ਕੋਵਾਰੀ ਸਾਹਿਬ ਨੂੰ ਨੇਸੋ ਠਾਨੇ ਦੇ ਵਿੱਚ ਮੇਰੇ ਪਖਰੇ ਦੀ ਤਕਲੀਫ ਸੀਗੀ ਮੇਰਾ ਮੇਰਾ ਕਿਤੇ ਇਲਾਜ ਨਹੀਂ ਹੋਇਆ ਫਿਰ ਕਿਸੇ ਨੇ ਮੈਨੂੰ ਇਹ ਡਾਕਟਰ ਦਾ ਐਡਰੈਸ ਰੋਡ ਤੇ ਤੁਸੀਂ ਉਹਨਾਂ ਕੋਲ ਜਾਓ ਫਿਰ ਨਾਲ ਪੀਸ ਕੇ ਫਿਰ ਨਾਲ ਕੱਢ ਕੋਲ ਉਹਨਾਂ ਨੇ ਮੇਰਾ ਇਲਾਜ ਕੀਤਾ ਸਾਲ 1998 ਦੇ मेरे ਮੇਰੇ 13 mm ਦੀ ਬੱਥਰੀ ਸੀਗੀ ਉਸ ਤੋਂ ਬਾਅਦ ਨਾ ਮੇਰੇ ਉਸ ਤੋਂ ਬਾਅਦ ਮੈਨੂੰ ਕੋਈ ਤਕਲੀਫ ਨਹੀਂ ਹੋਈ ਮਨ ਡਾਕਟਰ ਸਾਹਿਬ ਨੇ ਲਿਖੇ ਰਹੇ ਤੇ ਤੇ ਸਰਟੀਫਿਕੇਟ ਵੀ ਤੇਰੇ ਹੁਣ ਕੋਈ ਪੱਥਰੀ ਨਹੀਂ ਹੈਗੀ ਤੂੰ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਮੇਰੇ 2 ਦਿਨ ਬਾਅਦ ਮੈਨੂੰ ਮੰਗਣੀ ਹੋ ਗਈ ਉਸ ਤੋਂ ਬਾਅਦ ਨਾਲੇ ਮੇਰਾ ਵਿਆਹ ਵੀ ਹੋ ਗਿਆ 4 ਦਿਨ ਬਾਅਦ ਉਸ ਤੋਂ ਬਾਅਦ ਡਾਕਟਰ ਸਾਹਿਬ मैं बहुत परेशान हां मैं 1 महीने हो गया दवाइयां खांदे नु उन नु मेनू कोई आराम नहीं आया फिर मैं डॉक्टर साहब को लाया हूं आज डॉक्टर सीबिया को मेरा स्टेट बैंक ना टाई अप हैला पर नांदा ते मैं हूं आजकल डॉक्टर साहब नु कहना मेनू ठीक कर दो for watching please like comment subscribe and ring bell for notification of latest updates